ਨੂਆ ਭੁੱਲਦਾ ਨਹੀਂ ਦਿਲ ਤੇਰੇ ਤੇ ਮਰਦਾ ਕਿਸੇ ਹੋਰ ਤੇ ਡੁੱਲਦਾ ਨਹੀਂ ਫੈਸਟੀਵਲ ਦੇਖੇ ਤੇਰੇ ਨਾਮ ਯਾਦ ਫਿੱਕੀ ਜੀ ਪੈਂਦੀ ਆ ਇੱਕ ਸੇਲੀ ਛੱਡ ਚੱਲੀ ਦੂਜੀ ਸਪਲੀ ਰਹਿੰਦੀ ਆ ਪਿੰਡ